ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਜਪੁਰੇ ਸ਼ਹਿਰ ਦੇ ਵਿੱਚ ਪੈਰ ਰੱਖਿਆ ਸਾਡੇ ਵੀਰ ਰਾਣਾ ਜੀ RAM ਸਿੰਘ ਜੀ ਰਾਣਾ ਔਰ ਇਹ ਨਾਮ ਸਿੱਕ ਆਪਣੇ ਆਪ ਦੇ ਵਿੱਚ ਇਤਿਹਾਸ ਬਣ ਚੁੱਕਿਆ ਔਰ ਉਹ ਇਤਿਹਾਸ ਹੈ ਜਿਹੜਾ ਕਾਮ ਨੂੰ ਪੰਤ ਨੂੰ ਕਿਸਾਨ ਭਰਾਵਾਂ ਨੂੰ ਰਹਿੰਦੇ ਸਵਾਸਾ ਤੱਕ ਉਹਨਾਂ ਦੀ ਆਉਣ ਬਣਾਉਣ ਦੇ ਵਿੱਚ ਗੱਲਾਂ ਨਹੀਂ ਕੀਤੀਆਂ ਕਰਕੇ ਵਿਖਾਇਆ ਕਿਸਾਨੀ ਸੰਘਰਸ਼ ਦੇ ਵਿੱਚ ਸਾਡੇ ਵੀ ਰਾਮ ਸਿੰਘ ਰਾਣਾ ਨੇ ਕਿ ਹਾਰ ਇਦਾਂ ਨਹੀਂ ਪੈਂਦੇ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ ਇਹ ਸਿਰੋਪਾਉ ਇਦਾਂ ਨਹੀਂ ਪੈਂਦੇ ਇਹਦੇ ਵਾਸਤੇ ਔਕਾਤ ਬਣਾਣੀ ਪੈਂਦੀ ਹੈ ਤੇ ਔਕਾਤ ਬਣਾਈ ਤੇ ਅੱਜ ਸਾਡੇ ਇਲਾਕੇ ਦੇ ਪਤਵੰਤੇ ਫਰਾਜਪੁਰ ਤੋਂ ਬੱਬੂ ਸਾਡੇ ਵੀਰ ਜਨਾਮ ਸਿੰਘ ਚਰੂਨੀ ਸੰਸਥਾ ਦੇ ਵੀਰ ਮੈਂਬਰ ਸਾਰੇ ਭਰਾ ਇੱਕ ਤੋਂ ਇੱਕ ਬੱਬੂ ਖੜਿਆ ਹੋਰ ਵੀਰ ਮੈਂ ਨਾਂਸ਼ ਸਾਰੇ ਦੇ ਨਹੀਂ ਜਾਣਦਾ ਬੜਾ ਮਾਣ ਦਿੱਤਾ ਪਰ ਮੈਂ ਸਿੰਘ ਰਾਣਾ ਜੀ ਨੂੰ ਮੇਰੀ ਕੱਲ ਦਾ ਗੁੱਸਾ ਲੱਗੇਗਾ ਪਰ ਮੈਂ ਇਸ ਵੀਰ ਦੇ ਹੰਝੂ ਵੇਖੇ ਨੇ ਮੈਂ ਇਸ ਵੀਰ ਨੇ ਦਰਦ ਵੇਖਿਆ ਮੈਂ ਢਾਬੇ ਦੇ ਵੇਖਿਆ ਮਥੇ ਲਾਈਵ ਨਹੀਂ ਸੀ ਹੋਇਆ ਪਰ ਅੱਜ ਆ ਜਿੰਨੇ ਵੀਰ ਖੜੇ ਨੇ मैं ਸਭ ਨੂੰ करनी ਬੇਨਤੀ ਕਰਨੀ ਚਾਹਾਂਗਾ ਤੁਹਾਡੇ ਸਾਰਿਆਂ ਸਾਹਮਣੇ ਤੁਹਾਡੇ ਹਾਰ ਮੁਬਾਰਕ ਨੇ ਪਰ ਇੱਕ ਗੱਲ ਯਾਦ ਰੱਖਿਓ ਜੇ ਆਪਾਂ ਉੱਥੇ ਸਾਲ ਰਹੇ ਆਂ ਸਾਲ ਸੁੱਤੇ ਆ ਹਟਲ ਤੇ ਤੇ ਹੋਟਲ ਛੱਡ ਕੇ ਸੁੰਨਾ ਤੇ ਘਰ ਨੂੰ ਵਾਪਸ ਆ ਗਏ वेखे ਹਾਲਾਤ ਵੇਖੇ ਉੱਦਲਦੇ ਆਪਾਂ ਸਾਰਿਆਂ ਨੇ ਕੀਨੇ ਕਿਸੇ ਨੇ ਨਹੀਂ ਵੇਖਿਆ ਜੀ ਗੁੱਸਾ ਨਾ ਕਰਿਓ ਜੇ ਕਿ ਜਥੇ ਬੰਦਿਆ ਨੇ ਹਾਲਾਤ ਵੇਖੇ ਹੋਟਲ ਇਹਨਾਂ ਨੇ ਫੜਿਆ ਨਹੀਂ ਮੇਰੇ ਕੋਲ ਕਹਿੰਦੇ ਨਹੀਂ ਭਾਈ ਜੀ ਮੇਰੇ ਸੇ ਜਿੰਨੀ ਸੇਵਾ ਹੋਗੀ ਮੈਂ ਖੁਦ ਕਰਾਂਗਾ ਇਹ ਬਚਨ ਸੀ ਨਾ ਦੇ ਮੇਰੇ ਨਾਲ ਬਿੱਲਾ ਵੀਰ ਸੀ ਕਮਾਨਾ ਵਾਲਾ ਸੀ ਇਕੱਠੇ ਹੋ ਕੇ ਨੌਜਵਾਨ ਗਏ ਸੀ ਫੇ ਲੰਗਰ ਛਕਿਆ ਰੋਟੀ ਕਾਦੀ ਰੋਟੀ ਦੇ ਪੈਸੇ ਵੀ ਸਾਡੇ ਕੋਲ ਨਹੀਂ ਲਏ ਇਹ ਵੀਰ ਕਿਸੇ ਕੋ ਭੀਖ ਨਹੀਂ ਮੰਗ ਰਿਆ ਇਹਨੇ ਕਰੋੜਾ ਰੁਪਇਆ ਕਰੋੜਾ ਰੁਪਇਆ ਕਿਸਾਨੀ ਸੰਘਰਸ਼ ਤੇ ਲਾਇਆ ਅੱਜ ਵੀ ਕੁਝ ਨਹੀਂ ਮੰਗ ਰਿਆ ਪਰ ਅੱਜ ਸਾਡਾ ਫਰਜ਼ ਹੈ ਇਸ ਵੀਰ ਦੇ ਹੋਟਲ ਨੂੰ ਖੜਾ ਕਰਨਾ ਇਹਦਾ ਹੋਟਲ ਖੜਾ ਹੋ ਗਿਆ ਨਾ ये ਫਿਰ ਕਰੋੜਾਂ ਚ ਹੈ ਕਿਉਂਕਿ ਕੰਮ ਤੋਂ ਹੀ ਬੰਦੇ ਦਾ ਲੱਖ ਸਿੱਧਾ ਹੁੰਦਾ ਹੈ ਛੁਪ ਪਰ ਜਿਹੜੇ ਹੋਟਲ ਦੇ ਹਾਲਾਤ ਨੇ ਜਿਵੇਂ ਕਰਜ਼ਾ ਚੜਿਆ ਇਹ ਨਹੀਂ ਕਹਿੰਦਾ ਮੇਰਾ ਕਰਜ਼ਾ ਲਾਓ ਇਹਨੇ ਵੀ ਨਹੀਂ ਕਿਹਾ ਨਾ ਹੋਟਲ ਦੇ ਪਰ ਰਾਣਾ ਜੀ ਮੈਂ ਬੇਨਤੀ ਕਰਦਾ ਜੇ ਸਾਡੀ ਕੌਮ ਚਾਹੁੰਦੀ ਆ ਜੇ ਸਾਡੀ ਕੌਮ ਕਿਸਾਨ ਜੱਤੇ ਬੰਦੇ ਚਾਹਣ ਤਾਂ ਉਹਨਾਂ ਨੂੰ ਇਹ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਅੱਜ ਇਸ ਸ਼ੁਰੂਆਤ ਵਿੱਚ 50000 ਰੁਪਏ ਦਾ ਇਹ ਛੋਟਾ ਜਿਹਾ ਚੈੱਕ ਕੰਮ ਜੀ ਬੀਤਦਾ ਰਾਜਪੁਰਾ ਵੱਲੋਂ ਆ ਕਿਸਾਨ ਜਥੇ ਬੰਦੀਆਂ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਰਾਮ ਸਿੰਘ ਰਾਣਾ ਜੀ ਨੂੰ ਚੱਲੋ ਇਹ ਮਾਇਆ ਕੋਈ ਵਿਖਾਵੇ ਵਾਸਤੇ ਨਹੀਂ ਮੈਂ ਫੇਰ ਕਹਦੇ ਆ ਸਾਡੇ ਕੰਮ ਬਥੇਰੇ ਨੇ ਰੋਜ਼ਾਨਾ ਲੱਖਾਂ ਦਾ ਰਾਸ਼ਨ ਜਾਂਦਾ ਦਵਾਈਆਂ ਜਾਂਦੀਆਂ ਹਸਪਤਾਲ ਬਣਦੇ ਤੁਸੀਂ ਖੜੇ ਹੋ ਤੁਸੀਂ ਖੜੇ ਵੀਰ ਹਾਂਜੀ ਹਾਂਜੀ ਹਾਂਜੀ ਪਰ ਸਰਪੰਚ ਸਾਹਿਬ ਅੱਗੇ ਆ ਜਾਓ ਤਮਾਮ ਸਿੱਧ ਗਿਆ ਜੋ 5-500 ਰੁਪਈਆ ਇਕੱਠਾ ਕਰੀਏ ਨਾ ਹਾਂਜੀ ਹਾਂਜੀ ਪਿੰਡ ਵਿੱਚੋਂ ਕਰ ਲੈਂਦਾ ਤੇ 50 50000 ਹੋ ਜੀਏ ਨਾ ਤੇ ਇਸ ਵੀਰ ਦਾ ਹੋਟਲ ਮਹੀਨੇ ਵਿੱਚ ਦੁਬਾਰਾ ਚੱਲ ਜਾਏਗਾ ਤੁਸੀਂ ਚਾਹੁੰਦੇ ਹੋ ਕੰਮ ਹੋਣਾ ਚਾਹੀਦਾ ਚਾਹੁੰਦੇ ਹੋ ਵੀਰ ਆਪਣੇ ਪਿੰਡ ਦੇ ਵਿੱਚੋਂ ਮੈਂ ਕਿਹਾ ਕੱਲਾ ਕਰੇ ਯਾਰ ਤੁਸੀਂ ਜੋ ਹਿੰਮਤ ਕਰੋ ਪਰ ਜੇ ਆਪਾਂ ਕਿਸਾਨੀ ਸੰਘਰਸ਼ ਵਸਤੀ ਮਾਇਆ ਇਕੱਠੀ ਕੀਤੀ ਪਿੰਡਾਂ ਪਿੰਡਾਂ ਦਾ ਦਸਬੰਧ ਲਾਇਆ ਅੱਜ ਫਿਰ ਜਾ ਤੇ ਸੰਘਰਸ਼ ਦਾ ਦਸਬੰਧ ਇਕੱਠਾ ਕਰਨਾ ਹੱਥ ਮੈਂ ਤਾਂ ਕਰਾਂਗਾ ਆਪਣੇ ਪਿੰਡ ਜਾਵਾਂਗਾ ਕਿਹੜੇ ਸਿੰਘ ਰਾਣਾ ਜੀ ਆ ਰਹੇ ਨੇ ਅੱਗੇ ਲੁਧਿਆਣਾ ਰਾਜਪੁਰਾ ਤੋਂ ਬਾਅਦ ਸਮਾਗਮ ਤੋਂ ਬਾਅਦ ਬਿਲਕੁਲ ਮੈਂ ਵੀਡੀਓ ਦੇ ਵਿੱਚ ਕਹਿਣਾ ਇਹ ਗੱਲ ਇੱਕ ਤਰੀਕ ਨੂੰ ਦੁੱਧਾ ਧਾਰੀ ਬਲਸੀ ਹੁੰਦੀ ਹੈ ਸਾਡੇ ਕੋਲ ਵੀ ਉਸ ਤੋਂ ਬਾਅਦ ਉਹ ਚਾਹੁੰਦੇ ਨੇ ਉਸ ਤੋਂ ਬਾਅਦ ਤੁਹਾਨੂੰ ਯਾਰ ਬਿਲਕੁਲ ਸਹੀ ਸਾਡਾ ਫਰਜ਼ ਬਣਦਾ ਜਦੋਂ ਇਹਨਾਂ ਨੇ ਆਪਣਾ ਮੈਂ 100 ਲੈ ਕੇ ਗਿਆ ਮੈਂ ਲੱਖ ਰੁਪਏ ਉਹਨਾਂ ਤਰਾਇਆ ਇਹਦੇ ਫੜਿਆ ਇਹਨੂੰ ਲਾਲਚੂ ਨਾ ਲੈ ਲੈ ਲੈਂਦੇ ਬਾਹਰੋਂ ਵਾਧੂ ਬੰਗਾਲਾ ਬਾਈ ਜੀ